بسم اللہ الرحمن الرحیم ناظرین السلام علیکم اسلام آباد ਤੋਂ حاضر ہے ਤੁਹਾਡਾ میزبان عبد القدوس اپنے ਸਾਥੀ مہمان میاں آصف علی دے نال اج اسی پنجابی دے حوالے نال پروگرام کران گے ماں بولی دے عالمی دیہاڑ تے پروگرام کر رہے نے میاں آصف علی صاحب تین صوبے اندر جڑا سنگم ہے گا جڑا پنجاب دا بوہہ ہے گا جنوبی بوہہ اوتھے پروگرام ہو ریا وا علامہ اقبال لائبریری وچ بڑا بڑا پروگرام اں او دے حوالے نال پوچھدیاں میاں صاحب ਜੀ ਇੱਕ ਦੂਸਰਾ ਪਹਿਲੇ ਦੇ ਤੁਸੀਂ ਅੱਜ ਇਹਦੇ ਬਾਰੇ ਗੱਲਬਾਤ ਕੀਤੀ ਮੈਨੂੰ ਵੀ ਸਦਿਆ ਬਹੁਤ ਸ਼ੁਕਰੀਆ ਤੁਹਾਡਾ ਤੇ ਗੱਲ ਇਹ ਆ ਕਿ ਰਹੀਮਯਾਰ ਖਾਨ ਜਿਹੜਾ ਪੰਜਾਬ ਦਾ ਪਹਿਲਾ ਜ਼ਿਲ੍ਹਾ ਔਰ ਪੰਜਾਬ ਦਾ ਸਭ ਤੋਂ ਅਹਿਮ ਜ਼ਿਲ੍ਹਾ ਇਹਦੇ ਵਿੱਚ ਮਾਂ ਬੋਲੀ ਦੇ ਹਵਾਲੇ ਨਾਲ ਪੰਜਾਬੀ ਮਾਂ ਬੋਲੀ ਦੇ ਹਵਾਲੇ ਨਾਲ ਪਹਿਲੇ ਕਦੀ ਪ੍ਰੋਗਰਾਮ ਹੋਏ ਨਹੀਂ ਅੱਜ ਤੋਂ 1 ਸਾਲ ਪਹਿਲੇ ਅਸੀਂ ਇੱਕ ਰੈਲੀ ਕੱਢੀ ਸੀ ਇੱਥੇ ਕਿ ਸਾਡੇ 450 ਬੰਦਾ ਉਹਦੇ ਵਿੱਚ ਸੀਗਾ ਉਸ ਤੋਂ ਬਾਅਦ ਫਿਰ ਕੋਈ ਪ੍ਰੋਗਰਾਮ ਹੋਇਆ ਨਹੀਂ ਮੁੜ ਕੇ ਇਸ ਕੋਸ਼ਿਸ਼ ਕਰਨ ਵਾਲੀ ਆ ਦੋਸਤਾਂ ਭਰਾਵਾਂ ਦਾ ਇਕੱਠ ਹੋ ਜਾਂਦਾ ਵਾ ਹਾਂਜੀ ਤੇ बड़ा प्रोग्राम ਵਧੀਆ हो जाएगा देखो जी ਇਸ ਵਾਰੀ असी ਹੁਣ कोशिश ਕੀਤੀ ਆ ਤੇ ਬਿਲਕੁਲ ਛੋਟ ਟਾਈਮ 'ਚ ਹੀ ਰੱਖਿਆ ਪਰ ਬੜਾ ਸੋਹਣਾ ਪ੍ਰੋਗਰਾਮ ਬਣ ਗਿਆ ਇਹਦੇ ਵਿੱਚ ਇੱਕ ਤੇ ਅਸੀਂ ਮਾਂ ਬੋਲੀ ਤੇ ਕੱਠ ਰੱਖਿਆ ਵਾ ਜਿਹਦੇ ਵਿੱਚ ਸਾਰੇ ਪੰਜਾਬੀ ਪਿਆਰੇ ਆਉਣਗੇ ਆ ਕੇ ਗੱਲਬਾਤ ਵੀ ਕਰਨਗੇ ਲੋਕਾਂ ਦੀ ਸ਼ਾਇਰੀ ਵੀ ਹੋਏਗੀ ਬਾਬਿਆਂ ਦਾ ਕਲਾਮ ਵੀ ਹੋਏਗਾ ਪੰਜਾਬੀ ਦੇ ਹਵਾਲੇ ਤੇ ਐਮਏ ਤੱਕ ਪੰਜਾਬੀ ਨੂੰ ਲਾਜ਼ਮੀ ਕੀਤਾ ਜਾਵੇ ਤੇ ਪਹਿਲੀ ਜਿਹੜੀ 8ਵੀਂ ਤੱਕ ਦੀ تعلیم ਉਹ ਦਿੱਤੀ ਹੀ ਪੰਜਾਬੀ ਚ ਜਾਵੇ ਕਿਉਂਕਿ ਬੱਚਾ ਜਿਹੜਾ ਆਪਣੀ ਮਾਂ ਬੋਲੀ ਦੇ ਵਿੱਚ ਸਿੱਖ ਸਕਦਾ ਉਹ ਕਿਸੇ ਹੋਰ ਬੋਲੀ ਚ ਨਹੀਂ ਸਿੱਖ ਸਕਦਾ ਜਿਵੇਂ ਸਿੰਧ ਦੇ ਵਿੱਚ ਸਾਰੀ تعلیم ਜਿਹੜੀ ਹੈ ਉੱਥੇ ਮੈਟ੍ਰਿਕ ਤੱਕ ਸਿੰਧੀ ਦਿੱਤੀ ਜਾਂਦੀ ਹੈ ਤੇ ਸਾਡੇ ਇੱਥੇ ਇੱਕ ਸਬਜੈਕਟ ਵੀ ਨਹੀਂ ਹੈ ਪੰਜਾਬੀ ਦਾ ਹਾਲਾਂਕਿ ਕੇਪੀ ਦੇ ਏ ਤੇ ਸਾਡਾ ਮੁਤਾਲਬਾ ਪੰਜਾਬੀ ਵਾਸਤੇ ਪੰਜਾਬੀ ਦੇ ਬڑے ਵੱਡੇ ਸੇਵਕ ਗਿਣੇ ਜਾਂਦੇ ਆ ਜਦੋਂ ਪੰਜਾਬ 'ਚ ਵੀ ਤੇ ਵਸਤੇ ਪੰਜਾਬ ਜਵੀ ਤੇ ਕੀ ਤੁਸੀਂ ਦੇਖਿਆ ਜਿਨਾ ਬੈਠੇ ਆਏ ਉਹ ਕਿਹੋ ਜਿਹਾ ਰਿਸਪੌਂਸ ਦੇ ਰਹੀ ਆ ਆਪਣੀ ਕੌਮ ਆਪਣੀ ਬਰਾਦਰੀ ਤੁਹਾਨੂੰ ਇਸ ਹਵਾਲੇ ਨਾਲ ਜੋ ਪੰਜਾਬੀ ਜਿਹੜੇ ਸੇਵਕ ਨੇ ਪੰਜਾਬੀ ਦੋਸਤ ਅਹਵਾਬ ਨੇ ਤੁਹਾਡੇ ਇਸ ਪ੍ਰੋਗਰਾਮ ਦੇ ਵਾਲ ਜਿਹੜਾ ਕੋਈ ਜੋਸ਼ੋ ਖੁਸ਼ਾ ਉਹਦੇ ਬਾਰੇ ਕੋਈ ਦੱਸੋ ਸਾਨੂੰ ਦੇਖੋ ਜੀ ਇੱਥੇ ਬਹੁਤ ਜ਼ਿਆਦਾ ਜੋਸ਼ ਹੈ ਕਿਉਂਕਿ ਪੰਜਾਬ ਦਾ ਬਹੁਤ ਅਹਿਮ ਜ਼ਿਲ੍ਹਾ ਵਾ ਔਰ ਇਹ ਪੰਜਾਬੀਆਂ ਦਾ ਸ਼ਹਿਰ ਆ ਔਰ ਇੱਥੇ ਪੰਜਾਬੀ ਦੇ ਨਾਲ ਮੁਹੱਬਤ ਕਰਨ ਵਾਲੇ ਆਪਣੀ ਸਕਾਫਤ ਤੇ ਆਪਣੀ ਰਹਿਤਲ ਤੇ ਆਪਣੀ ਬੋਲੀ ਦੇ ਨਾਲ ਪਿਆਰ ਕਰਨ ਵਾਲੇ ਲੋਕ ਮੌਜੂਦ ਆ ਔਰ ਇੱਥੇ ਆ ਕੇ ਅਸੀਂ ਜਿਹੜਾ ਖਾਜਾ ਗੁਲਾਮ ਫਰੀਦ ਐਵਾਰਡ ਰੱਖਿਆ ਵਾ ਬੜਾ ਪੰਜਾਬੀ ਕਿਤਾਬਾਂ 2022 ਦੇ ਉੱਤੇ ਕਿ ਜਿਹੜੀਆਂ ਜਿਹੜੀਆਂ ਕਿਤਾਬਾਂ ਛਪੀਆਂ ਉਹਨਾਂ ਤੇ ਅਸੀਂ ਖਾਜਾ ਗੁਲਾਮ ਫਰੀਦ ਐਵਾਰਡ ਵੀ ਦੇ ਰਹੇ ਉਹਦੇ ਲਈ ਬੜੀ ਦੂਰੋਂ ਦੂਰੋਂ ਕਿਤਾਬਾਂ ਆਈਆਂ ਲੋਕਾਂ ਨੇ ਰਾਬਤੇ ਕੀਤੇ ਆ ਤੇ ਜਿਹੜੇ ਐਵਾਰਡ ਜਾ ਰਹੇ ਉਹ ਲਾਹੌਰ ਆ ਇਸਲਾਮਾਬਾਦ ਆ ਗੁਜਰਾਂ ਆ ਲਿਆਣੀ ਕਿ ਬੜੀ ਦੂਰ ਦੂਰ ਤੱਕ ਜਾ ਰਹੇ ਆ ਨਾਜ਼ਰੀਨ ਪੰਜਾਬ ਦਾ ਬੜਾ ਵੱਡਾ ਸੂਫੀ ਸ਼ਾਇਰ ਆ ਖਾਜਾ ਗੁਲਾਮ ਫਰੀਦ ਬੜਾ ਉਹਨਾਂ ਦਾ ਕਾਫੀਆ ਨੇ ਉਹਨਾਂ ਦਾ ਬੜਾ ਕਲਾਮ ਹੈ ਉਹਨਾਂ ਦੇ ਨਾਂ ਦੇ ਸੂਬਾ ਤੇ ਖਾਜਾ ਗੁਲਾਮ ਫਰੀਦ ਸਾਹਿਬ ਜਿਹੜੇ ਆ ਪੰਜਾਬੀ ਦੇ ਬਹੁਤ ਵੱਡੇ ਸ਼ਾਇਰ ਆ ਪੰਜਾਬ ਦੀ ਬਹੁਤ ਵੱਡੀ ਹਸਤੀ ਆ ਤੇ ਪੰਜਾਬੀ ਦੇ ਜਿਹੜੇ ਵੱਡੇ ਸੱਤ ਸੂਫੀ ਸ਼ਾਇਰ ਆ ਉਹਨਾਂ ਦੇ ਵਿੱਚ ਖਾਜਾ ਗੁਲਾਮ ਫਰੀਦ ਸਾਹਿਬ ਦਾ ਵੀ شمار ਆ ਤੇ ਉਹਨਾਂ ਦੇ ਨਾਂ ਤੇ ਐਵਾਰਡ ਦੇ ਰਹੇ ਇਸ ਵਜ੍ਹਾ ਤੋਂ ਇਹਦੀ ਜਿਹੜੀ ਸਜਦਾ ਜਿਆ ਜਿਹੜੀ ਇਹਦੀ ਧੂਮ ਧਾਮ ਇਹ ਪੂਰੀ ਦੁਨੀਆ ਤੇ ਖਿਲ ਗਈ ਸੂਫੀ ਸ਼ਾਇਰ ਨੇ ਬਜ਼ੁਰਗ ਨੇ ਅੱਲਾ ਵਾਲੇ ਨੇ ਬਹੁਤ ਵਾ ਔਰ ਦਾ ਕਲਾਮ ਜਿਹੜਾ ਸਾਹਿਬ ਦੇ ਆਪਣੇ ਕਲਾਮ ਦੇ ਵਿੱਚ ਵੀ ਪੂਰੇ ਪੰਜਾਬ ਦਾ ਜ਼ਿਕਰ ਆਂਦਾ ਇੱਥੋਂ ਲੈ ਕੇ ਸ਼ਹਿਰ ਜਲੰਧਰ ਤੱਕ ਦਾ ਹੁੰਦਾ ਦੇ ਕਲਾਮ ਚ ਵਾ ਔਰ ਬੜਾ ਤੁੜਾ ਕੇ ਦੱਸੋਗੇ ਸਾਡੇ ਨਾਜ਼ਰੀਨ ਨੂੰ ਪੀਐਸ ਪ੍ਰੋਗਰਾਮ ਦੇ ਵਿੱਚ ਕੁਝ ਅਵਾਰਡ ਦੇ ਰਹੇ ਹੋ ਕਿਹੜੀਆਂ ਅਹਿਮ ਸ਼ਖਸੀਅਤਾਂ ਨੇ ਜਿਨ੍ਹਾਂ ਨੂੰ ਅਵਾਰਡ ਮਿਲ ਪੰਜਾਬੀ ਸ਼ਾਇਰ ਵੀ ਆ ਤੇ ਜਿਹੜੇ ਪੀਰ ਮੁਹੰਮਦ ਸ਼ਾਹ ਖਨੀਆਰਵੀ ਜਿਨ੍ਹਾਂ ਦੇ ਨਸ਼ੀਨ ਉਹਨਾਂ ਦੀ ਪੀਰ ਦੀ ਹੀਰ ਬੜੀ ਮਸ਼ਹੂਰ ਆ ਅੱਛਾ ਔਰ ਸਾਲ ਪਹਿਲੇ ਦੀ ਉਹਨਾਂ ਦੀ ਉਹ ਚਲਦੀ ਆ ਰਹੀ ਆ ਤੇ ਉਹਨਾਂ ਦੇ ਸਜਾਦਾ ਨਸ਼ੀਨ ਆ ਜਿਹੜੇ ਸਦ ਇਥੇ ਮੀਆ ਅਮਰ ਸ਼ਬਾਜ਼ਾ ਜਲੰਧਰ ਪ੍ਰਾਈਵੇਟ ਲਿਮਟਿਡ ਵਾਲੇ चेचे ਚੇਚੇ ਪੁਰਾਣੇ ਐ ਇਹਦੇ ਵਿੱਚ ਤੇ ਇਹਦੇ ਵਿੱਚ ਜਿਹੜੇ ਬਾਕੀ ਐਵਾਰਡ ਜਾ ਰਹੇ ਆ ਉਹ ਹਰ ਕੈਟਾਗਰੀ ਸੀ ਪੰਜ ਕੈਟਾਗਰੀਜ਼ ਬਣਾਈਆਂ ਸੀ ਅੱਛਾ ਅੱਛਾ ਉਹਨਾਂ ਦੇ ਵਿੱਚ ਹਰ ਕੈਟਾਗਰੀ 'ਚ ਸ਼ਾਮਲ ਕੀਤਾ ਲੋਕਾਂ ਨੇ ਆਪਣੀਆਂ ਕਿਤਾਬਾਂ ਭੇਜਵਾਈਆਂ ਸਾਡੀ ਜਿਊਰੀ ਜਿਹੜੀ ਸੀਗੀ ਜਿਹਦੇ ਵਿੱਚ ਜਨਾਬ ਐ ਹਸਨੈਨ ਪੱਟੀ ਸਾਹਿਬ ਕੂਕ ਪਾਕਿਸਤਾਨ ਕੂਕ ਦੇ ਚੇਅਰਮੈਨ ਵੀ ਆ ਤੇ ਕਿਤਾਬ ਰਾਹੇ ਮਦੀਨਾ ਜਿਹੜੀ ਪੰਜਾਬੀ ਦੇ ਉੱਤੇ ਇੱਕ ਰੈਫਰੈਂਸ ਬੁੱਕ ਆ ਉਹਦੇ ਮੁਸੰਨਫ ਆ ਬੜੀ ਵੱਡੀ ਕਿਤਾਬ ਆ ਤੇ ਉਹ ਮੌਜੂਦ ਸੀਗੇ ਉਹਦੇ ਵਿੱਚ ਪੀਰ ਮੁਹੰਮਦ ਸ਼ਾਹ ਦੇ ਜਿਹੜੇ ਸਜਾਦਾ ਨਸ਼ੀਨ ਆ ਵਿੜਾ ਪੀਰ ਮੁਹੰਮਦ ਸ਼ਾਹ ਦੇ ਸਰਬਰਾ ਵਾ ਸਾਜਦਾ ਹਮਦ ਬੁਖਾਰੀ ਸਾਹਿਬ ਉਸ ਜਿਊਰੀ ਸੀ ਆਸਫ ਰਜ਼ਾ ਸਾਹਿਬ ਉਸ ਜਿਊਰੀ ਚ ਸ਼ਾਮਲ ਸੀ ਅਸਰ ਰਜ਼ਾ ਸਾਹਿਬ ਸ਼ੇਖੂਪੁਰੇ ਦੇ ਆ ਤੇ ਬਹੁਤ ਵੱਡਾ ਨਾਮ ਆ ਪੰਜਾਬੀ ਦੇ ਹਵਾਲੇ ਨਾਲ ਤੇ ਇਹਨੂੰ ਬਕਾਇਦਾ ਤੌਰ ਦੇ ਉੱਤੇ ਜਿੰਜਿਆਂ ਨੇ ਸਾਰਾ ਦੇਖ ਕੇ ਫਿਰ ਫਾਈਨਲ ਕੀਤਾ ਕਿ ਇਹਨਾਂ ਲੋਕਾਂ ਨੂੰ ਇਹ ਅਵਾਰਡ ਦਿੱਤੇ ਜਾ ਰਹੇ ਆ ਤੇ ਕੋਈ ਦੱਸੋਗੇ ਸਾਡੇ ਨਾਜ਼ਰੀਨੋ ਇਹ ਬੜੇ ਕਿਹੜੇ ਖੁਸ਼ਕਿਸਮਤ ਨੇ ਜਿਨ੍ਹਾਂ ਨੂੰ ਇਹ ਅਵਾਰਡ ਮਿਲ ਗਿਆ ਖਾਜਾ ਫਰੀਦ ਵਿੱਚ ਹਵਾਲਾ ਤਰੀਕ ਨੂੰ ਹਾਂਜੀ 21 ਤਰੀਕ ਨੂੰ 21 ਫਰਵਰੀ ਬੂਹਾ ਹੈਗਾ ਉੱਥੇ ਬੜਾ ਵੱਡਾ ਪ੍ਰੋਗਰਾਮ ਹੋ ਰਿਹਾ ਵਾ ਰਹੀਮਿਆਰ ਤੁਸੀਂ ਜਿਹੜਾ ਤਸ਼ਰੀਫ ਲੈਣਾ ਚਾਹੋ ਨੀ ਆਸਿਫ ਨਾਲ ਰਾਬਤਾ ਕਰ ਸਕਦਾ ਵਾ ਇਹ ਪ੍ਰੋਗਰਾਮ ਤੁਹਾਨੂੰ ਬੜਾ ਯਾਦ ਰਹੇਗਾ ਤੁਹਾਡੇ ਨਾਲ ਰਾਬਤਾ ਕਾਇਮ ਕਰਨਾ ਚਾਹਵੇ ਇਸ حوالے ਨਾਲ अह न पूछ लीजिए मेरा अपना नंबर फो मेरा फोन नंबर 03027632488 बल्कि 03027632488 मेरा नंबर है 03027632488 ਜਿਹੜਾ ਵੀ ਕੋਈ ਦੋਸਤ رابطہ ਕਰੇ ਉਹ ਇਸ ਪ੍ਰੋਗਰਾਮ ਵਿੱਚ تشریف ਲਿਆ ਸਕਦਾ ਵਾ ਪ੍ਰੋਗਰਾਮ ਜਿਹੜਾ ਕਿ ਕਿੱਥੇ ਹੋ ਰਿਹਾ ਵਾ ਇਹਦਾ ਥਾਂ ਦੱਸ ਦਿਓ ਇਹ ਦੀ ਉਹਦੇ ਆਡੀਟੋਰੀਅਮ ਉਸ ਦਿਨ ਪੰਜਾਬੀ ਕਿਤਾਬਾਂ ਦੇ ਉੱਥੇ ਅਸੀਂ ਸਰ 200 ਕਿਤਾਬਾਂ ਜਿਹੜੀਆਂ ਪੰਜਾਬੀ ਦੀਆਂ ਅਹਿਮ ਕਿਤਾਬਾਂ ਉਹ ਲਾਇਬ੍ਰੇਰੀ ਨੂੰ ਡੋਨੇਟ ਕਰ ਰਹੇ ਆਂ تے اوتھے او دا پھر سیکشن دا افتتاحی ہوے گا پہلے اوتھے 27000 کتاباں سی تے انہاں دے وچ پنجابی دیاں جیڑیاں صرف 21 کتاباں سی اچھا اچھا بڑا نظر ਤੁਹਾਡੇ کولو تھوڑی جہ معلومات ہور وی لے لینے ہیں ਆਪਾਂ WhatsApp ਦੇ ਨਾਲ ਤੁਸੀਂ ਕੁਝ ਕੁ ਕਰਦੇ ਰਹਿੰਦੇ ਹੋ ਕਿ ਜਨਾਬ ਹੋਰ ਤੁਹਾਡੇ ਦੋਸਤ ਵੱਡੇ ਆ ਸਰਪ੍ਰਸਤ ਆ ਬਜ਼ੁਰਗ ਆ ਸਾਡੇ ਔਰ ਉਹਨਾਂ ਦੀ ਜ਼ੇਰੇ ਪੰਜਾਬੀ ਦਾ ਇੱਕ ਅਖਬਾਰ ਆ ਉਹ ਵੀ ਆਪਣਾ ਅਮੀ ਆਸਫ ਸਾਹਿਬ ਚਲਾ ਰਹੇ ਨੇ ਔਰ ਨਾਲ ਮੁਦੱਸਰ ਸਾਹਿਬ ਵੀ ਸਰਪ੍ਰਸਤੀ ਔਰ ਖੁਦ ਮੁਦੱਸਰ WhatsApp ਕਈ ਅਖਬਾਰ ਨੇ ਪੰਜਾਬੀ ਦੀ ਬੜੀ ਖਿਦਮਤ ਕਰ ਰਿਹਾ ਹੈ ਦੋਸਤਾਂ ਦਾ ਜਿਹੜਾ ਇਕੱਠ ਹੈਗਾ ਉਹ ਥੋੜਾ ਜਿਹਾ ਦੱਸੋਗਾ ਕਿਹੜੇ ਕਿਹੜੇ ਆਪਣੇ ਬਟਸਾਬ ਨੇ ਤੇ ਬਟਸਾਬ ਨੇ ਤੇ ਉਥੇ ਪੰਜਾਬ ਹਾਊਸ ਇੱਕ ਬੜਾ ਵੱਡਾ ਈਦਾਰਾ ਵੀ ਕਾਇਮ ਕੀਤਾ ਹੋਆ ਔਰ ਸਾਰਾ ਆਪਣੇ ਪੱਲਿਓਂ ਕਾਇਮ ਕੀਤਾ ਜਿਹਦੇ ਵਿੱਚ ਆਡੀਟੋਰੀਅਮ ਵੀ ਆ ਜਿਹੱਚ ਲਾਇਬ੍ਰੇਰੀ ਵੀ ਆ ਜਿਹੱਚ ਸਟੂਡੀਓਜ਼ ਵੀ ਵੱਟ ਸਾਹਿਬ ਭੁਲੇਖਾ ਅਖਬਾਰ 32 ਸਾਲ ਤੋਂ ਚਲਾ ਰਿਹਾ ਹੈ ਪੰਜਾਬੀ ਦਾ ਮਾਸ਼ਾਅੱਲਾ ਔਰ ਮੁਸਲਸਲ ਚੱਲ ਰਿਹਾ ਪੰਜਾਬ ਦੇ ਵਿੱਚ ਪੰਜਾਬੀ ਦੇ ਟੋਟਲ ਤਿੰਨ ਤੇ ਅਖਬਾਰ ਆ ਪਹਿਲਾ ਭੁਲੇਖਾ ਸੀ ਫਿਰ ਲੁਕਾਈ ਜਮੀਲਪਾਲ ਸਾਹਿਬ ਨੇ ਕੱਢਿਆ ਤੇ ਫਿਰ ਇਹ ਜਿਹੜਾ ਰੋਜ਼ਵਾਰ ਪੰਜਾਬੀ ਜ਼ਬਾਨ ਆ ਜਿੰਨੂੰ ਅੱਜਕੱਲ ਜਿਹਦੀ ਸੇਵਾ ਮੈਂ ਕਰ ਰਿਹਾ ਵਾਂ ਤੇ ਵੱਟ ਸਾਹਿਬ ਦੀਆਂ ਖਿਦਮਤਾਂ ਬਹੁਤ ਜ਼ਿਆਦਾ ਪੁਰਾਣੀਆਂ ਵਾਂ ਤੇ ਉਹ ਭੁਲਾਈਆਂ ਨਹੀਂ ਜਾ ਸਕਦੀਆਂ ਯਾਨੀ ਕਿ ਜਿਹੜੇ ਪੰਜਾਬੀ ਦੇ ਚੰਦ ਲੋਕ ਆ ਜਿਨ੍ਹਾਂ ਦੀ ਸੇਵਾ ਬਹੁਤ ਜ਼ਿਆਦਾ ਉਹਨਾਂ ਅਚ ਮਦਸਰ ਇਕਬਾਲ ਵੱਟ ਸਾਹਿਬ ਦਾ ਵੀ ਇੱਕ ਨਾਮ ਮੌਜੂਦ ਆ ਨਾਲ ਇlias ਕੁਮਨ ਸਾਹਿਬ ਤੇ ਇੱਕ ਨਜ਼ੀਰ ਕੋਟ ਸਾਹਿਬ ਦਾ ਨਾਮ ਲੈਣਾ ਮੈਂ ਭੁੱਲ ਗਿਆ ਨਜ਼ੀਰ ਕੋਟ ਸਾਹਿਬ ਪੰਜਾਬੀ ਨੈਸ਼ਨਲਿਜ਼ਮ ਦੇ ਜਿਹੜੇ ਬਾਨੀ ਆ ਪਾਕਿਸਤਾਨ ਦੇ ਵਿੱਚ ਉਹ ਨਜ਼ੀਰ ਕੋਟ ਸਾਹਿਬ ਆ ਆਪਣਾ ਇੱਕ ਸ਼ਾਇਰ ਨੇ ਤੁਹਾਡੇ ਨਾਲ ਬੜਾ ਉਹਨਾਂ ਦੀਆਂ ਤਸਵੀਰਾਂ ਅਸੀਂ ਦੇਖਦੇ ਦਾ ਬਹੁਤ ਬੜੇ ਖੂਬਸੂਰਤ ਆਦਮੀ ਜੀ ਔਰ ਬੜਾ ਅੱਛਾ ਪੰਜਾਬੀ ਚ ਲਿਖਿਆ ਔਰ ਬਹੁਤ ਕੁਝ ਲਿਖਿਆ ਪੰਜਾਬੀ ਸ਼ਾਇਰਾਂ ਦੇ ਵਿੱਚ ਅਫਜ਼ਲ ਸਾਹਿਰ ਹੋ ਬਾਬਾ ਨਜਮੀ ਹੋ ਗਏ ਬੜੇ ਨਾਮ ਆ ਉਹਨਾਂ ਦਾ ਵੱਡੇ ਨਾਮ ਹੈ ਪੰਜਾਬੀ ਦੇ حوالے ਨਾਲ ਅੱਜ ਨਾਜ਼ਰੀਏ ਥੋੜਾ ਜਿਹਾ ਮੈਂ ਤੁਹਾਨੂੰ ਹੋਰ ਆਸਮੀ ਆਸਫ ਅਲੀ ਦੇ ਬਾਰੇ ਦੱਸਣਾ ਚਾਹ ਰਿਹਾ ਹਾਂ ਕਿ ਬੜੇ ਤਾਲੁਕ ਰਿਹਾ ਵਾ ਅਸੀਂ ਇੱਕਠੇ ਅਖਬਾਰ ਚੈਨਲ ਵਿੱਚ ਐਕਸਪ੍ਰੈਸ ਕਰਦੇ ਰਹੇ ਹਾਂ ਸਾਡਾ ਇੱਕੋ ਹੀ ਸਮਝ ਲਓ ਤੇ ਇਹ ਸਵਾਲ ਇਹਨਾਂ ਦਾ ਸਾਨੂੰ ਪਤਾ ਕਿ ਮਾਸ਼ਾਅੱਲਾ ਇਹਨਾਂ ਦੀਆਂ ਬਹੁਤ ਕਾਹਵਸ਼ਾਂ ਨੇ ਔਰ ਮੈਂ ਇਹ ਵੀ ਤੁਹਾਨੂੰ ਦੱਸਣਾ ਚਾਹ ਰਿਹਾ ਕਿ ਜਿਹੜਾ ਮਸ਼ਰਕੀ ਪੰਜਾਬ ਵਾਲਾ ਜਿਹੜਾ ਹਿੰਦੁਸਤਾਨ ਦਾ ਪੰਜਾਬ ਆ ਪੰਜਾਬੀ ਸੇਵਕ ਆਂਦੇ ਨੇ ਆਪਣੇ ਇੱਥੇ ਮੁਕੱਦਸ ਮੁਕਾਮਾਂ ਦੀ ਜ਼ਿਆਰਤ ਵਾਸਤੇ ਉਹਨਾਂ ਦਾ ਵਾਸਤੇ ਉਹਨਾਂ ਨਾਲ ਵੀ ਇਹਨਾਂ ਦਾ ਬੜਾ ਰਾਪਤਾ ਰਹਿੰਦਾ ਵਾ ਬੜੇ ਉਹਨਾਂ ਦੀ ਵੀ ਸੇਵਾ ਕਰਦੇ ਆ ਉਹਨਾਂ ਨੂੰ ਇਲਾਕਾ ਘੁਮਾਉਂਦੇ ਆ ਫਰਾਂਦੇ ਆ ਉੱਥੇ ਜਾ ਕੇ ਕਵਰੇਜ ਵੀ ਕਰਦੇ ਜਿਹੜੇ ਉਹਨਾਂ ਦੇ ਖਾਸ ਖਾਸ ਪੰਜਾਬ ਦੇ ਈਵੈਂਟ ਹੁੰਦੇ ਆ ਪਾਕਿਸਤਾਨੀ ਪੰਜਾਬ ਦੇ ਜਿਹੜੇ ਮਸ਼ਰਕੀ ਪੰਜਾਬ ਵਾਲਿਆਂ ਦੇ ਤੇ ਉਥੋਂ ਜਿਹੜੇ دوست ਹੈ ਬਾਹਰ ਬੰਦੇ ਨੇ ਉਥੋਂ ਦੇ ਬਾਰੇ ਕੀ ਦੱਸਦੇ ਨੇ ਉਥੇ ਪੰਜਾਬੀ ਅਖਬਾਰ ਵਾਵਾ ਨਿਕਲਦੇ ਜਾ ਰਹੀ ਆ ਤੇ ਉਹ ਬੱਚਿਆਂ ਨੂੰ ਆਣੀ ਬਲਕਿ ਹੁਣ ਜਿਹੜਾ ਤਾਜ਼ਾ ਤਰੀਨ ਕੰਮ ਹੋਇਆ ਭਗਵੰਤ ਮਾਨ ਜਿਹੜਾ ਉਥੇ ਦਾ ਕੀਤਾ ਪਿਛਲੇ ਦਿਨਾਂ 'ਚ ਕਿ ਮੇਰੇ ਖਿਆਲ ਇਹ 20 ਫਰਵਰੀ ਤੋਂ ਪਹਿਲੇ ਪਹਿਲੇ ਉਹਨੇ ਕਿਹਾ ਸੀ ਜਿੰਨੇ ਬੋਰਡ ਸਾਈਨ ਬੋਰਡ ਦਾ ਸਰਕਾਰੀ ਤੌਰ ਤੇ ਲੱਗੇ ਹੋਏ ਉਹ ਸਾਰਿਆਂ ਦੇ ਵਿੱਚ ਟੌਪ ਤੇ ਗੁਰਮੁਖੀ ਪੰਜਾਬੀ ਜਿਹੜੀ ਆ ਜ਼ਾਹਿਰਾ ਉਹ ਗੁਰਮੁਖੀ ਤੇ ਇੱਕ ਸਕ੍ਰਿਪਟਾਂ ਲਿਖੇ ਉਹਨਾਂ ਨੇ ਕਿਹਾ ਜੀ ਟਾਪ ਤੇ ਪੰਜਾਬੀ ਚ ਲਿਖੋ ਫਿਰ ਹਿੰਦੀ ਚ ਫਿਰ ਅੰਗਰੇਜ਼ੀ ਚ ਅੱਛਾ ਤੇ ਪੰਜਾਬੀ ਸਭ ਤੋਂ ਉੱਤੇ ਕਰੋ ਸਭ ਚੇਂਜ ਕਰਾਤੇ ਔਰ ਲਿਖੀ ਹੁੰਦੀ ਆ ਤੇ ਫਿਰ ਪੰਜਾਬੀ ਦਾ ਨੰਬਰ ਐਵੇਂ ਨਹੀਂ ਚੱਲਦਾ ਬੜੀ ਗੱਲ ਆ ਨੇ ਕੀ ਨਾਂ ਦੱਸਿਆ ਭਗਵੰਤ ਮਾਨ ਭਗਵੰਤ ਮਾਨ ਭਗਵੰਤ ਮਾਨ ਸਾਹਿਬ ਆਏ ਨੇ ਸਾਡੇ ਵੱਲ ਮੁਬਾਰਕ ਕਬੂਲ ਕਰਨ ਪੰਜਾਬ ਵੱਲੋਂ ਮੁਬਾਰਕ ਬਾਤ ਕਬੂਲ ਕਰਨ ਦੇ ਬੜਾ ਵੱਡਾ ਉਹਨਾਂ ਨੇ ਫੈਸਲਾ ਕੀਤਾ ਵਾ ਤਾਂ ਸਾਰੀ ਸਿੱਖ ਬਰਾਦਰੀ ਦੇ ਨਾਲ-ਨਾਲ ਪੰਜਾਬ ਪਾਕਿਸਤਾਨੀ ਪੰਜਾਬ ਦੇ ਜਿਹੜੇ ਪੰਜਾਬੀ ਇਸ ਗੱਲ 'ਤੇ ਬੜੇ ਖੁਸ਼ ਹੋਏ ਆ ਤੇ ਕੁਝ ਜਿਹੜੇ ਅਖਬਾਰ ਉਥੋਂ ਨਿਕਲਦੇ ਆ ਜਾਂ ਜਿਹੜੇ ਉਥੋਂ ਵੱਡੇ ਸੇਵਕ ਪੰਜਾਬੀ ਦੇ ਹਵਾਲੇ ਨਾਲ ਪਾਕਿਸਤਾਨ ਚ ਆਂਦੇ ਵੀ ਗੱਲ ਐਵੇਂ ਦੀਵੇ ਨਾਲ ਦੀਵਾ ਪੜਦਾ ਹਾਂਜੀ ਬਿਲਕੁਲ ਜੀ ਉਥੇ ਬੜੇ ਵੱਡੇ ਨਾਮ ਪੰਜਾਬੀ ਦੇ ਹਵਾਲੇ ਨਾਲ ਪੰਜਾਬੀ ਸਹਾਫਤ ਦੇ ਹਵਾਲੇ ਨਾਲ अजीत ਬਹੁਤ ਵੱਡਾ ਅਖਬਾਰ ਉਥੇ ਦਾ ਜਗ ਬਾਣੀ ਬਹੁਤ ਵੱਡਾ ਅਖਬਾਰ ਆ ਜਿਹੜੇ ਉਥੇ ਚੱਲ ਰਿਹਾ ਆ ਸਤਨਾਮ ਸਿੰਘ ਮਾਨਕ ਸਾਹਿਬ ਸਾਡੇ ਦੋਸਤ ਆ ਜਿਹੜੇ ਉਹ ਬਹੁਤ ਵੱਡੇ ਜਰਨਲਿਸਟ ਆ ਉਥੇ ਲਈ ਯਾਨੀ ਕਿ ਉਥੇ ਜਿਹੜਾ ਪੰਜਾਬੀ ਅਧਿਵਾਲੇ ਨਾਲ ਕੰਮ ਹੋ ਰਿਹਾ ਵਾ ਯਕੀਨਨ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਉਥੇ ਸਾਡੇ ਤੋਂ ਜ਼ਿਆਦਾ ਹੋ ਰਿਹਾ ਪਰ ਉਹਦੀ ਵਜ੍ਹਾ ਇਹ ਆ ਕਿ ਇੱਕ ਤੇ ਉਥੇ ਸ਼ੁਰੂ ਤੋਂ ਪੰਜਾਬੀ ਸਰਕਾਰੀ ਜ਼ੁਬਾਨ ਬਣੀ ਔਰ ਪੰਜਾਬੀ ਪੜਾਈ ਜਾ ਰਹੀ ਆ ਜਿਵੇਂ ਸਾਡੇ ਸਿੰਧ ਦੇ ਵਿੱਚ ਦੇਖੋ ਸਾਡੇ ਪੰਜਾਬ ਚ ਤਿੰਨ ਅਖਬਾਰਾ ਪੰਜਾਬੀ ਦੇ ਟੋਟਲ ਸਾਡੀ ਆਬਾਦੀ ਹੈਗੀ 11 ਕਰੋੜ ਸਿੰਧੀ ਆਬਾਦੀ ਹੈਗੀ ਸਾਰੀ 4.5 ਕਰੋੜ ਉਥੇ 450 ਅਖਬਾਰ माशाला जी ये नहीं कहंदा चाहंदा कि गलत अच्छा कर रहे हैं। कि उनका देखो ना सर। ओ दी कि हां पठान भाई ने बलोच पढ़ाने उन ने अबे हम गल सीख ने ਉਹਨਾਂ ਨੂੰ ਦੇਖ ਕੇ ਸਾਨੂੰ ਵੀ ਆਪਣੀ ਮਾਂ ਬੋਲੀ ਵਾਸਤੇ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਹਹੀ ਫਰਕ ਮੈਂ ਦੱਸ ਰਿਹਾ ਕਿ ਤੁਸੀਂ ਦੇਖੋ ਕਿ ਸਿੰਧ ਵਿੱਚ ਇੰਨਾ ਅਖਬਾਰ ਦੀ ਵਜ੍ਹਾ ਸਿੰਧ ਵਿੱਚ ਇੰਨਾ ਨੈਸ਼ਨਲਿਜ਼ਮ ਹੋਣ ਦੀ ਬੋਲੀ ਪੜ੍ਹਾਈ ਜਾਂਦੀ ਹੈ ਕੋਈ ਲੈਂਗੁਏਜ ਪੜ੍ਹਾਈ ਜਾਂਦੀ ਹੈ ਫਿਰ ਉਸ ਧਰਤੀ ਦਾ ਵੀ ਜ਼ਿਕਰ ਹੁੰਦਾ ਜਿੱਦੋਂ ਧਰਤੀ ਦੇ ਨਾਲ ਮੁਹੱਬਤ ਮਾਂ ਬੋਲੀ ਦੇ ਨਾਲ ਮੁਹੱਬਤ ਇਸ ਬੰਦੇ ਦੇ ਬੰਦੇ ਦੀ ਇੱਕ شناخت ਹੈਗੀ ਆ ਬੰਦੇ ਦੇ ਵਿੱਚ ਇੱਕ ਮਿਠਾਸ ਪੈਦਾ ਕਰਦੀ ਆ। ਤੇ ਅਸੀਂ ਇਹ ਕੋਸ਼ਿਸ਼ ਕਰਾਂਗੇ ਕਿ ਇਸ ਸਵਾਲੇ ਪ੍ਰੋਗਰਾਮ ਹੋਰ ਵੀ ਕਰਦੇ ਰਹੀਏ ਤੇ ਇਹੜਾ ਖਾਜਾ ਗੁਲਾਮ ਫਰੀਦ ਦੇ حوالے ਨਾਲ ਮਾਂ ਬੋਲੀ ਦਾ ਆਲਮੀ ਦਿਹਾੜਾ ਸੀ ਉਹਦੇ ਉੱਤੇ ਵੀ ਤੁਹਾਨੂੰ ਸਪੈਸ਼ਲ ਕਵਰੇਜ ਪੇਸ਼ ਕਰਾਂਗੇ ਇਨਸ਼ਾਅੱਲਾ 21 ਤਰੀਕ ਨੂੰ ਲੇਕਿਨ ਇਹਦੇ ਨਾਲ ਨਾਲ ਅਸੀਂ ਤੁਹਾਨੂੰ ਇਹ ਵੀ ਦੱਸਣਾ ਚਾਹ ਰਹੇ ਹਾਂ ਕਿ ਜਿਹੜੇ ਸਾਡੇ ਸੂਫੀ ਬਜ਼ੁਰਗ ਨੇ ਇਹ ਸਾਡੀ ਪੰਜਾਬੀ ਜ਼ੁਬਾਨ ਦੇ ਨਾਲ ਇਹ ਇਹਨਾਂ ਦਾ ਬਿਲਕੁਲ ਐਵੇਂ ਸਮਝ ਲਓ ਕਿ ਚੋਲੀ ਦਮਨ ਦਾ ਸਾਥ ਹੈਗਾ ਵਾ ਤੇ ਜਿਸ ਤਰ੍ਹਾਂ ਸਿੱਖ ਬਰਾਦਰੀ ਦੇ ਲੋਕ ਇੱਥੇ ਆਉਂਦੇ ਆ ਉਹ ਕਿਸੇ ਹੋਰ ਹਵਾਲੇ ਨਾਲ ਨਹੀਂ ਆਉਂਦੇ ਉਹ ਵੀ ਆਪਣੀ ਮذਬੀ ਇਬਾਦਤ ਦੇ ਹਵਾਲੇ ਨਾਲ ਆਉਂਦੇ ਆ ਤੇ ਪੰਜਾਬੀ ਨੂੰ ਉਹਦੇ ਉਹਦੇ ਨਾਲ ਸ਼ਰੂਕ ਮਿਲਦਾ ਲੋਕ ਆਪਸ ਮਿਲਦੇ ਬੈਠਦੇ ਆ ਇਸੇ ਤਰ੍ਹਾਂ ਜਿਹੜੇ ਬਾਬਾ ਗੁਰੂ ਨਾਨਕ ਜੀ ਸੀ ਉਹਨਾਂ ਦਾ ਵੀ ਪੱਖ ਪਰ ਜਿਹੜਾ ਜਿਹੜੇ ਸੂਫੀ ਸ਼ਾਇਰ ਨੇ ਆਪਣਾ ਬਾਬਾ ਫਰੀਦ ਬਾਬਾ ਫਰੀਦ ਨਾਲ ਉਹਨਾਂ ਦਾ ਬੜਾ ਤਾਲੁਕ ਸੀਗਾ ਹਾਂਜੀ ਉਹਨਾਂ ਦੇ ਕੀਦਰਤ ਮੰਸੀ ਖਾਸ ਕਲਾਮ 'ਚ ਵੀ ਬੜਾ ਬਾਬਾ ਗੁਰੂ ਨਾਨਕ ਦਾ ਬੜਾ ਜ਼ਿਕਰ ਹੈਗਾ ਵਾ ਤੇ ਇਹ ਸਾਰਾ ਜਿਹੜਾ ਸੂਫੀ ਲੋਕ ਨੇ ਜਿਹੜੇ ਸਾਡੇ ਸ਼ਾਇਰ ਹਜ਼ਰਤ ਨੇ ਬਾਬਾ ਨਜਮੀ ਦਾ ਪੰਜਾਬੀ ਦੀ ਸ਼ਾਨ ਨੇ ਸ਼ਾਨਾ ਬਿਲਕੁਲ ਜੀ ਔਰ ਮੈਂ ਦੂਜੀ ਗੱਲ ਇੱਥੇ ਫਰੀਦ ਵੀ ਮੀਆਂ ਮੁਹੰਮਦ ਬਖਸ਼ੀ ਇਹ ਸਾਰੇ ਲੋਕ ਪੜ੍ਹਾਏ ਜਾਣਗੇ ਸ਼ਾਹ ਹੁਸੈਨ ਪੜ੍ਹਾਇਆ ਜਾਏਗਾ ਜਦੋਂ ਉਹ ਪੜ੍ਹਾਏ ਜਾਣਗੇ ਤੇ ਉਹ ਅਮਨ ਮੁਹੱਬਤ ਦੀ ਗੱਲ ਕਰਨਗੇ ਹੀਰ ਵਾਰਿਸ ਸ਼ਾਹ ਜਿਹੜੀ ਉਹ ਪੰਜਾਬ ਦਾ ਇਨਸਾਈਕਲੋਪੀਡੀਆ ਪੂਰਾ ਯਾਨੀ ਕਿ ਪੂਰਾ ਫਿਰ ਉਸ ਧਰਤੀ ਦੀ ਉਸ ਖਿੱਤੇ ਦੀ ਉਹਦੇ ਰਸਮੋ ਰਿਵਾਜ ਦੀ ਉਦਿਆ ਰਵਾਇਤ ਦੀ ਉਹਦੇ ਜਿਓਗ੍ਰਾਫੀਏ ਦੀ ਹਰ ਸ਼ੈ ਦੀ ਗੱਲ ਹੋਏਗੀ ਇਸ ਲਈ ਪੜ੍ਹਾਈ ਜਾਣਾ ਜਿਹੜੀ ਪੰਜਾਬੀ ਆ ਉਹ ਬਹੁਤ ਜ਼ਰੂਰੀ ਆ ਜਿਵੇਂ ਬਾਕੀ ਸੂਬਿਆਂ ਚ ਉਹਨਾਂ ਦੀ ਸਬਾਨਾ ਪੜ੍ਹਾਇਆ ਜਾ ਰਹੀਆਂ ਜਿਵੇਂ ਸਿੰਧ ਚ ਮੀਡੀਅਮ ਆਫ ਇਨਸਟਰਕਸ਼ਨ ਹੀ ਸਿੰਧੀ ਆ ਉਵੇਂ ਸਾਡਾ ਵੀ ਇਹ ਮੁਤਾਲਬਾ ਔਰ ਉਸੇ ਕੋਈ ਗਲਤ ਮੁਤਾਲਬਾ ਨਹੀਂ ਕਰ ਰਿਹਾ ਬੜਾ ਗਹਿਨ ਮੁਤਾਲਬਾ ਦੇਖੋ ਕਿ ਪੰਜਾਬੀ ਪੜ੍ਹਾਉਣ ਦੇ ਨਾਲ ਇਨਕਾਸੀ ਕੋਈ ਪੰਜਾਬੀ ਬੋਲਣੀ ਸਿੱਖ ਲੈਣੇ ਆ ਪੰਜਾਬੀ ਤਾਂ ਸਾਨੂੰ ਆ ਜਾਂਦੀ ਪੰਜਾਬੀ ਸਾਨੂੰ ਨਹੀਂ ਪੜ੍ਹਾਉਂਦੇ ਸਾਡੇ ਬੱਚਿਆਂ ਨੂੰ ਪੰਜਾਬੀ ਆ ਨਹੀਂ ਆ ਲੇਕਿਨ ਮਸਲਾ ਨਾ ਪੜ੍ਹਾਉਣ ਦੀ وجہ ਤੋਂ ਸਾਡਾ ਜਿਹੜਾ ਪੂਰੇ ਖਿੱਤੇ ਦੀ ਜਿਹੜੀ ਵਸੀਦਤ ਵਾ ਜਿਹੜੀ ਇੱਥੋਂ ਦੀ ਸਮਝ ਲਓ ਸਦੀਆਂ ਦਾ ਜਿਹੜਾ ਸਾਡਾ ਸ਼ਾਉਰ ਵਾ ਉਹਦੇ ਤੋਂ ਅਸੀਂ ਬੇਬਹਾਰਾ ਰਹਿ ਜਾਂਦੇ ਹਾਂ ਉਹਦੇ ਤੋਂ ਅਸੀਂ ਮਹਿਰੂਮ ਹੋ ਗਏ ਆ ਜਿਹੜਾ ਸਾਡੇ ਬਾਬਾ ਬੁੱਲ੍ਹੇ ਸ਼ਾਹ ਨੇ ਕੀ ਆਖਿਆ ਸਾਨੂੰ ਕੋਈ ਪਤਾ ਨਹੀਂਗਾ ਸਾਡੇ ਬਾਬਾ ਖਾਜਾ ਗੁਲਾਮ ਫਰੀਦ ਨੇ ਕੀ ਫਰਮਾਇਆ ਸਾਨੂੰ ਕੋਈ ਪਤਾ ਨਹੀਂ ਆ ਬਾਬਾ ਫਰੀਦ ਕੀ ਆਖ ਤੇ ਇਲਮ ਦੇ ਮੋਤੀ ਪਰੋਏ ਹੋਏ ਨੇ ਅਸੀਂ ਉਹਨਾਂ ਤੋਂ ਮਹਿਰੂਮ ਆ ਕਿ ਸਾਨੂੰ ਉਹ ਪੜ੍ਹਨੀ ਨਹੀਂ ਆਂਦੀ ਉਹ ਆਪਣੀ ਜ਼ੁਬਾਨ ਪੜ੍ਹਨੀ ਨਹੀਂ ਆਂਦੀ ਪਤਾ ਹੀ ਨਹੀਂ ਲੱਗਦਾ ਤੇ ਇਹ ਆਪਣਾ ਜਿਹੜਾ ਸਿੱਖ ਸਿੱਖ ਭਰਾਦਰੀ ਦੇ ਲੋਕ ਆਂਦੇ ਆ ਉਹ ਆਗੇ ਇੱਥੇ ਜਿਹੜੇ ਦੇਖਦੇ ਆ ਲੋਕੀ ਬਨਾਲਾ ਪੰਜਾਬੀ ਬੋਲਦੇ ਉਹਨਾਂ ਨੂੰ ਹੈਰਤ ਤੇ ਹੁੰਦੀ ਹੋਣੀ ਹੈ ਕਿ ਯਾਰ ਅਸੀਂ ਸਮੇਂ ਦੇ ਸੀ ਕਿ ਪੰਜਾਬ ਪਾਕਿਸਤਾਨ ਜਾਵਾਂਗੇ ਪਤਾ ਨਹੀਂ ਉਹ ਉਰਦੂ ਬੋਲਦੇ ਹੋਣ ਜੀ ਦੇਖੋ ਜੀ ਉਹ ਆਂਦੇ ਆ ਤੇ ਉਹਨਾਂ ਦਾ ਅਕਸਰ ਇਹ ਕਹਿਣਾ ਹੁੰਦਾ ਕਿ ਅਸੀਂ ਇੱਧਰ ਆ ਤੇ ਉਹ ਉਥੇ ਤਾਮਲ ਵਾ ਲੇਕਿਨ ਗੱਲਬਾਤ ਉਹਨਾਂ ਪਰ ਸਾਰਾ ਕੁਝ ਉਹੀ ਉਹਦਾ ਤੇ ਨਾਜ਼ਰੀਨ ਬਹੁਤ ਸ਼ੁਕਰੀਆ ਅੱਜ ਦਾ ਪ੍ਰੋਗਰਾਮ ਤੁਹਾਨੂੰ ਅਸੀਂ ਪੇਸ਼ ਕੀਤਾ ਮਈ ਆਸਿਫ ਅਲੀ ਦਾ ਮੈਂ ਬੜਾ ਸ਼ੁਕਰੀਆ ਅਦਾ ਕਰਦਾ ਉਹ ਬੜਾ ਵੱਡਾ ਪ੍ਰੋਗਰਾਮ ਕਰ ਰਿਹਾ ਇਸ ਪ੍ਰੋਗਰਾਮ ਦੇ ਬਾਅਦ ਨਾਲ ਵੀ ਵਾਹ ਖਾਸੀ ਕਵਰੇਜ ਪੇਸ਼ ਕਰਾਂਗੇ ਤੇ ਉਸ ਵਕਤ ਤੱਕ ਹੁਣ ਅਗਲੇ ਪ੍ਰੋਗਰਾਮ ਤੱਕ ਸਾਨੂੰ ਇਜਾਜ਼ਤ ਦਿੱਤੀ ਜਾਵੇ ਆਪਣਾ ਆਪਣੇ ਦੋਸਤਾਂ ਦਾ ਆਪਣੇ ਭਰਾਵਾਂ ਦਾ ਆਪਣੇ ਆਲੇ ਦੁਆਲੇ ਰਹਿਣ ਵਾਲੇ ਸਾਰੇ ਮੁਮਿਨਾਂ ਦਾ ਮੁਸਲਮਾਨਾਂ ਦਾ ਸਾਰੇ ਇਨਸਾਨਾਂ ਦਾ ਬਹੁਤ ਆਪਣਾ ਖਿਆਲ ਰੱਖਣਾ ਵਾ ਤੁਸੀਂ ਅੱਲਾ ਹਾਫਿਜ਼